आम आदमी पार्टी ने सरकार और प्रशासन खिलाफ किसानों के हक विच मोर्चा खोल देता है जिथे मंडिया विच किसान भारदाने दी काट लेके चिंतित सन् होई आम आदमी पार्टी वलो सरकार खिलाफ नाराजगी फरोजपुर विच जिला प्रबंधकी कैंपप्लेक्स ते बाहर पार्टी दा धरना प्रदर्शन जिला मुखी भूपिंदर कौर ने दसया की मंडियां किसान परेशान हो रहे हन जिथे एक पासे किसान ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਧਰਨੇ ਦਿੱਤੇ ਜਾ ਰਹੇ ਹਨ बार दाने ਮੰਡੀਆਂ मिलन ਬਾਹਰ ਦਾਣੇ ਨਾ ਮਿਲਣ असी ਪਰੇਸ਼ਾਨ ਹਨ नाल ਅਸੀਂ ਕਿਸਾਨਾਂ तो ਨਾਲ ਹਾਂ ਫਿਰੋਜ਼ਪੁਰ ਤੋਂ ਇਹ ਬਨੇ ਕਹਿੰਦੇ ਸਾਡੀ ਵਿਆਹ ਦੇ ਘਰ ਵੀ ਹੋਦੀ ਹੋਂਦ ਕਦ ਯਾਦ ਹੈ ਘਰ ਵੀ ਹੋਦੀ ਹੋਂਦ ਸਾਡਾ ਪਰ ਕੈਪਟਨ ਸਾਹਿਬ ਜੀ ਤੁਹਾਨੂੰ ਪਿਆਰ ਨਾਲ ਕਹਿੰਦੇ ਆ ਲੈ ਅੱਗੇ ਤੁਹਾਨੂੰ ਕਿਹਾ ਜੋਬ ਲੈ ਆਉਂਦੇ ਨਾ ਬੁਣੇ ਰਹਿਣੋ ਕੋਈ ਰਜ਼ੀਰਾ ਹੋਗੇ ਤੁਸੀਂ ਇਹ ਸਾਡੀ ਮੰਤ ਮੰਨੋ ਛੇਤੀ ਛੇਤੀ ਆਪਣੀ ਕਾਨਕ ਜੀ ਮੇਰੇ ਮਾਰਦਾਨਾ ਗੱਬਾਰ ਪਾੜੇ ਦੇ ਲੱਟੇ ਦੇ ਵਿੱਚ ਤੱਕ ਦੇ ਵਿੱਚ ਬਹੁਤ ਜਿਆਦੇ ਸਾਡਾ ਮੇਨ ਕਾਰਨਾ ਵੀ ਸਾਨੂੰ ਮਾਰਦਾਨਾ ਨੇ ਲੱਗਾਇਆ ਜੋ ਬਾਦਨ ਰਿਕਟ ਕਰਕੇ ਜੋ ਕਿਸਾਨ ਸਾਡੇ ਮੰਡੀਆਂ ਚ ਰੋ ਰਹੇ ਉਦੋਂ بارش ਨੰ ਕਨਕਨ ਫਿਜ ਰਹੀ ਕਿਸਾਨ ਪਹਿਲੇ ਹੀ ਬਹੁਤ ਦਬਾਅ ਹੇਜੇ ਅੱਜ ਸਰਕਾਰ ਕੋਈ ਵੀ ਧਿਆਨ ਨਹੀਂ ਕਰ ਰਹੀ ਤੇ ਕਿਸਾਨਾਂ ਦਾ ਬੜੀ ਮੁਸ਼ਕਲ ਹੈ ਕਿਸਾਨਾਂ ਨੇ ਫਸਲਾਂ ਪਾਲ ਲਿਆ ਉਹ ਮਗਧੀਆਂ ਰਾਤਾਂ ਜੋ ਕਿ ਜਨਵਰੀ ਫਰਵਰੀ ਦੀਆਂ ਰਾਤਾਂ ਹੁੰਦੀਆਂ ਉਹ ਜਾ ਕੇ ਅਸੀਂ ਕੱਡੀਆਂ ਹੋਈਆਂ ਸੱਪਾਂ ਦੀਆਂ ਸਰੀਆਂ ਵਿੱਚ ਅਸੀਂ ਫਸਲਾਂ ਪਾਲਦੇ ਆਂ ਜੋ ਕਿ ਜੋ ਫਸਲਾਂ ਪੱਕ ਜਾਂਦੀਆਂ ਜਿਹਦੀ ਸਾਡੇ ਲਈ ਨਾ ਝੋਨੇ ਦੀ ਕੋਈ ਵੈਲਿਊ ਰਹਿੰਦੀ ਨਾ ਕੰਕ ਦੀ ਰਹਿੰਦੀ ਅਸੀਂ ਹੋਰ ਵੀ ਫਸਲਾਂ ਜੇ ਕਿ ਜੀ ਕਿਸਾਨ ਕਹਿੰਦੀ ਐ ਸਰਕਾਰ ਕਹਿੰਦੀ ਵੀ ਤੁਸੀਂ ਫਸਲੀ ਚੱਕਰ ਬਾਲੋ ਅਸੀਂ ਆਲੂ ਵੀ ਜਿੱਕੇ ਵੀ ਬਹੁਤ ਦੇਖੇ ਜੋ ਕਿ ਸਾਡੇ ਰੂਲੇ ਐ ਟਰਾਲੀਆਂ ਭਰ-ਭਰ ਕੇ ਅਸੀਂ ਸਿੱਟੀਆਂ ਜੋ ਕਿ ਉਹਨਾਂ ਨਾਲ ਬਿਮਾਰੀਆਂ ਫੈਲੀਆਂ ਸਾਨੂੰ ਪਤਾ ਸਾਡੇ ਬਾਹਰ ਮੂਰੇ ਕਿਵੇਂ ਆਲੂਆਂ ਦੀ ਢੇਰ ਲੱਗੇ ਹੁੰਦੇ ਸੀ ਜੋ ਕਿ ਅਸੀਂ देखे ਨਹੀਂ ਸਰਕਾਰ ਨੇ ਅੱਜ ਸਾਡੀ मेन मांग ਹੀ ਵੀ ਸਾਡਾ ਬਾਤ ਦਾ ਨਾ ਮਿਲ ਕੇ फसल चकी ਦੀ ਫਸਲ ਚੱਕੀ ਜਾ ਕਿ ਜੋ ਜ਼ਿੰਮੇਦਾਰ ਭਰਾ ਆਦੇ ਘਰਾਂ ਨੂੰ ਜਾਣ ਪਹਿਲਾਂ ਤਾਂ ਦਿੱਲੀ ਬਾਰਡਰ ਤੇ ਰੋ ਰਹੇ ਹੈ ਪਹਿਲਾਂ दिल्ली बॉडर ਰੋਲੇ बैठे ਚ ਸੀ ਹੁਣ ਦਿੱਲੀ ਬਾਰਡਰ ਤੇ ਬੈਠੇ ਆ ਉਥੇ ਬਾਰਸ਼ਾਂ ਨੇਹਰੀਆਂ ਚੱਲੀ ਜਾਂਦੇ ਸਾਨੂੰ ਦੁੱਖ ਹੁੰਦਾ ਜੀ ਅਸੀਂ ਵੀ ਇੱਕ ਕਿਸਾਨ ਦੀ ਧੀ ਹਾਂ